اور رABI لکھ دے نے کہ سَب نبی نبواتی سُڑی سُڑی خوشبو آ گئی ہے۔ سبحان اللہ میں اس بات تے کتنی دلیلا پیش کر سکنا۔ صحابہ پاک فرماندے نے جدوں نبی پاک صلی اللہ تعالی ਲਪੜਾ ਹੁੰਦਾ ਹਜ਼ੂਰ ਨੂੰ ਕਿ ਹਜ਼ੂਰ ਕਿਧਰ ਗਏ ਤੋ ਫਰਮਾਇਆ ਪੁੱਛਣ ਦੀ ਲੋੜ ਵੀ ਪਉਂਦੀ ਲਈ ਕਿ ਜਰਾ ਦੱਸਿਆ ਜੇ ਕੰਬਲੀ ਵਾਲਾ ਕਿੱਥੇ ਤੋ ਫਰਮਾਇਆ ਸਿਆਵਾ ਫਰਮਾਦਣੇ ਜਿੱਥੂ ਜਿੱਥੂ ਕੰਬਲੀ ਵਾਲਾ ਗੁਜ਼ਰ ਜਾਂਦਾ ਹਾ ਉਥੋ ਉਥੋ ਮਹਿਬੂਬ ਦੀ ਖੁਸ਼ਬੂ ਆਉਂਦੀ ਰਹਦੀ ਸੁਭਾਨ ਅੱਲਾਹ ਖੁਸ਼ਬੂ ਦੇ ਨਾਲ ਨਾਲ ਤੁਰਿਆ ਰਹਿਣਾ ਤੇ ਹਜ਼ੂਰ ਤੱਕ ਪਹੁੰਚ ਜਾਣਾ ਤੋ ਜਦੋਂ ਦਰਵਾਜ਼ਾ ਖੁੱਲਿਆ ਨਾ ਹਜ਼ੂਰ ਅੰਦਰ ਤਸ਼ਰੀਫ ਲੈ ਗਏ ਅੱਗੇ ਕੋਈ ਮਸੱਲੀ ਤੇ ਖੜਾ ਹੈ ਸੁਭਾਨ ਅੱਲਾ ਸੁਭਾਨ ਅੱਲਾ ਉੱਚਿਆ ਖਿਆਲ ਸੁਭਾਨ ਅੱਲਾ ਅੱਗੇ ਕੋਈ ਮਸੱਲੇ ਤੇ ਖੜਾ ਹੈ ਤੇ ਫਿਰ ਮੈਂ ਕੁਰਬਾਨ ਜਾਣਾ ਸਿਹਾਬਾ ਬਾਗ ਦੀ ਨਮਾਜ਼ ਅਸਾਂ ਤੇ ਨਮਾਜ਼ ਪੜ੍ਹੀਏ ਨਾ ਸਾਨੂੰ ਕਈ ਖਿਆਲ ਆਉਂਦੇ ਸਾਨੂੰ ਕਈ ਖਿਆਲ ਆਉਂਦੇ ਘਰ ਦਾ ਖਿਆਲ ਹੁੰਦਾ ਹੈ ਮਾਲ ਦਾ ਖਿਆਲ ਹੁੰਦਾ ਹੈ ਫਸਲ ਦਾ ਖਿਆਲ ਹੁੰਦਾ ਬੱਚਿਆਂ ਦਾ ਖਿਆਲ ਹੁੰਦਾ ਹੈ ਅਗਰ ਮੈਂ ਦੁਕਾਨਦਾਰਾਂ ਦੀ ਗੱਲ ਕਰਾਂ ਤਾਂ ਦੁਕਾਨ ਦਾ ਖਿਆਲ ਹੁੰਦਾ ਹੈ ਇਹ ਅਲਮੀਆਂ ਖਿਆਲ ਆਉਂਦੇ ਹਜ਼ਾਰਾਂ ਖਿਆਲ ਆਉਂਦੇ نماز تے خیال کتے توجہ ہے پر صحابہ بارے نماز ہے نا نماز پہ پڑھ دے نے تے نظر ایتھے سبحان اللہ بچی جا ਸੁਭਾਨ ਅੱਲਾ ਨਮਾਜ਼ ਛੱਡ ਕੇ ਨਾ ਤੇ ਇੰਜ ਦੇਖਿਆ ਸੁਭਾਨ ਅੱਲਾ ਤੇ ਮੇਰੇ ਮਹਬੂਬ ਦੀ ਨਜ਼ਰ ਪਈ ਤੇ ابو ਦੱਤਰ ਸੁਭਾਨ ਅੱਲਾ ਸਾਰੇ ਆਕੋ ਰਜ਼ੀ ਅੱਲਾਹੁ ਤਾਲਾ ਅਲੋ ਦਾ ਨਾ ਤੇ ਨਾਲੇ ਤੇ ਕੇ ਲਾਇਆ ਕਰੋ ਤੇ ਨਾਲੇ ਪੜਿਆ ਕਰੋ ਸੱਲੱਲਾਹੁ ਹਜ਼ੂਰ ਨੇ ਫਰਮਾਇਆ ਜਿਹੜਾ ਬੰਦਾ ਮੇਰਾ ਨਾਮ ਸੁਣ ਕੇ ਮੈਨੇ ਤੇ ਦਰੂਦ ਨਾ ਪੜੇ ਉਹ ਬੰਦਾ ਬਖੀਲ ਹੈ ਚਮ ਲਬਣਾ ਇਹ ਫਖਰਾ ਸਵਾਬ ਹੈ ਤੇ ਸੋਨੇ ਤੇ ਦਰूद ਪੜ ਲੈਣਾ ਇਹ ਫਖਰਾ ਸਵਾਬ ਹੈ ਸੁਭਾਨ ਅੱਲਾਹ ਜੀ ਆਪ ਕੋ ਸੁਭਾਨ ਇਹ ਬਸਰੀ ਬਾਤ ਹੈ ਭਾਰ ਤੇ ਆਪਣੀ ਮਰਜ਼ੀ ਹੈ ਚੱਲ ਸਕਦਾ ਨਾ ਨਾ ਆਪਣੀ ਮਰਜ਼ੀ ਉਹਦੀ ਚੁੰਮ ਲਵੇ ਸੁਭਾਨ ਅੱਲਾਹ ਨਾ ਤੁਮੇ ਉਹਦੀ ਮਰਜ਼ੀ ਕੋਈ ਬਾਤ ਨਹੀਂ ਲੇਕਿਨ ਹਜ਼ੂਰ ਦਾ ਨਾਮ ਚੁੰਮ ਕੇ ਸਾਰੇ ਪੜਿਆ ਕਰੋ ਸੱਲੱਲਾਹੁ ਤਾਲਾ